ਹੁਣ ਨਾਮ ਸਾਡਾ ਦੇਖ ਨਿਤ ਚੈਨਲਾਂ ਤੇ ਹੁੰਦਾ ਏ ਤੇਥੋਂ ਸੋਨਾ ਕੱਟ ਹੁਣ ਫੋਟੋਆਂ ਖਚਾਉਂਦਾ ਏ ਹੋ ਜਿੰਨੇ ਤੇਰੇ ਆਡਿਟ ਚ ਪੈਸੇ ਜੁੜਦੇ ਆ ਜਿੰਨੇ ਤੇਰੇ ਆਡਿਟ ਚ ਪੈਸੇ ਜੁੜਦੇ ਆ ਉਹ ਤੋਂ